ਸਾਰੇ ਤੋਂ ਪਹਿਲਾਂ ਮੈਨੂੰ ਪਹਿਲੀ ਦੱਸਣਾ ਮੈਂ ਤੁਹਾਹ ਹੌਲੀ ਬੋਲਾਂਗਾ ਕਿਉਂਕਿ ਹੁਣ ਗੰਗਲ ਨਾਲ ਬੋਲਣਾ ਵੀ ਪੈਂਦਾ ਤੇ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਮੁੱਖ ਮੰਤਰੀ ਸਾਹਿਬ ਜੀ ਤੇ ਬਹੁਤ ਬਹੁਤ ਸਾਡੇ ਬਾਰੇ ਭਰਾਜਾ ਬਣੀ ਹੁੰਦੀ ਹੈ ਹੈ ਜੀ ਪਹਿਲੀ ਐਲੀ ਹੈ ਪਹਿਲੀ ਵਾਰ ਬੋਲ ਰਿਹਾ ਤੇ ਪਹਿਲੀ ਵਾਰ ਸਪੀਚ ਨਿਕਲ ਤੇ ਨਾਮੇ ਉਸ ਜੀ ਕਿ ਨਾ ਬੋਲਦਾ ਮੈਂ ਸਿਰ ਥੋੜਾ ਨਾਲ ਦੋ ਤਿੰਨ ਦਿਨ ਦੀਆਂ ਚੰਗੀਆਂ ਲੱਗੀਆਂ ਆਖਰੇ ਕਰਕੇ ਹਾਂ ਨਾ ਦੇ ਦਿਓ ਨਹੀਂ ਚੰਗੀਆਂ ਲੱਗੀਆਂ ਸੱਸੀ ਕਰਵਾ ਲਿਓ ਕੁਰਸੀ 'ਤੇ ਆਰਾਮ ਨਾਲ ਬਹਿਣ ਹੋ ਜਾਗੇ ਦੇਖ ਲਓ ਕੀ ਗੱਲ ਕਰਦੇ ਹੋ ਨੂੰ ਮੈਂ ਕਾਂਗਰਸ ਪਾਰਟੀ ਕੋਲ ਨਹੀਂ ਬੜੇ ਲੋਕਾਂ ਨੇ ਸਵਾਲ ਚੱਕੇ ਤੇਰਾ ਪੁੰਦਰਾ ਵਧੀਆ ਕੰਮ ਜਾਂਦਾ ਜੀ ਤੈਨੂੰ ਵੀ ਨੋਟਿਸ ਇੱਥੇ ਹੋਣਗੇ। ਜਾਂ ਤੇਰੇ ਕੋਲ ਚੰਗੇ ਪੈਸੇ ਸੀ। ਘਰ ਪਾਲਿਆ ਸੀ। ਜ਼ਮੀਨਾਂ ਨਾਲੀ ਸੀ। ਮੇਰੇ ਬਾਪੂ ਤੇਰੇ ਕੋਲ ਸੀ। ਤੈਨੂੰ ਇਹ ਕਿਤੇ ਚਾਹੁੰਦੀ ਲੋੜ ਕੀ ਸੀ? ਉਸ ਤੋਂ ਬਾਅਦ ਮੈਂ 3-4 ਦਿਨ ਲੋਕਾਂ ਦੇ ਵਿਚਾਰ ਸੁਣੇ। ਜਿੰਨਾ ਕਿ ਮੇਥੋਂ ਹੋ ਸਕੇ ਆ ਮੋਨ ਦੇ ਰਿਵਿਊ ਬਣੇ ਕਿ ਉਹ ਕੀ ਕਹਿ ਰਹੇ ਨੇ। ਕਿ ਉਹਨਾਂ ਦੇ ਵਿਚਾਰ ਨੇ। ਪਰ ਮੈਂ ਸਾਰਾ ਕੁਝ ਦੇਖ ਕੇ ਜਦੋਂ ਮੈਂ ਡੇਟਾ ਕੀਤਾ ਮੈਂ ਇੱਕ ਕਨਕਲੂਜਨ ਕੱਢਿਆ ਕਨਕਲੂਜਨ ਕੀ ਸੀ ਵੀ ਇਹ ਸਟੇਜ ਨੂੰ ਰਾਜਨੀਤਿਕ ਖੇਤਰ ਨੂੰ ਅਸੀਂ ਲੋਕਾਂ ਨੇ ਇੰਨਾ ਕੁ ਬਦਨਾਮ ਕਰਤਾ ਇੰਨਾ ਕੁ ਇਹਦੇ ਦੇ ੱੱੱਬੇ ਲਾ ਕੇ ਕਿ ਜਦੋਂ ਕੋਈ ਵੀ ਬੰਦਾ ਇਹਦੇ ਵਿੱਚ ਪਰਫੈਕਸ਼ਨ ਚਾਹੁੰਦੀ ਕੋਸ਼ਿਸ਼ ਕਰਦਾ ਹੈ ਲੋਕੋ ਤੇ ਕਿੰਧੂ ਕਰਦੇ ਪਰ ਪਰਸੋਂ ਜਦੋਂ ਸੁਨੀਲ ਬਰਸਾ ਮੇਰੇ ਸਾਡੇ ਮਾਨ ਸਾਹਿਬ ਪਰ ਜਾਣਕਾਰੀ ਨਹੀਂ ਮੈਨੂੰ ਲੱਗਦਾ ਵੀ 2017 ਦਾ ਕਿਰਿਆ 11 ਤੱਕ ਉਹਨਾਂ ਨੇ ਮੇਰਾ ਕਦੇ ਨਾਮ ਹੀ ਨਹੀਂ ਸੁਣਿਆ ਉਹਨਾਂ ਨੇ ਕੈਪਟਨ ਸਾਹਿਬ ਕਹਿੰਦਾ ਜੀ ਤੁਸੀਂ ਗੈਂਗਸਟਰ ਪਾਰਟੀ ਕਰ ਰਹੇ ਹੋ ਗਏ ਇਹਨਾਂ ਨੇ ਆਹ ਕਰ ਦੇਣਾ ਇਹਨਾਂ ਨੇ ਉਹ ਕਰ ਦੇਣਾ ਉਦੋਂ ਮੈਂ ਉਹਨਾਂ ਤੇ ਕੁਐਸਚਨ ਪੁੱਛਿਆ ਮਗਰ ਕੈਪਟਨ ਸਾਹਿਬ ਉਹ ਕਹਿੰਦਾ ਕਿ ਇਹ ਪਾਰਟੀ ਕਿ ਨਹੀਂ ਸੀ 2018 ਤੋਂ ਲੈ ਕੇ 2021 ਤੱਕ ਉਸ ਦਾ ਬਹੁਤ ਸਿਆਣੀ बहुत ਬਹੁਤ ਸੂਝਵਾਨ बहुत ਤੁਸੀਂ ਮੱਚਾ ਨੂੰ ਪੜ੍ਹੇ ਲਿਖੇ ਤੁਸੀਂ ਕੀ ਕਰਤਾ ਲੈ ਕੇ ਨਹੀਂ ਗਏ ਉਹ ਤੋਂ ਬਾਅਦ ਕਲਮਾਯੁਗ ਸਰਵੀਰਵਾਲ ਸਾਹਿਬ ਬੋਲ ਕੇ ਗਏ ਇਹਨਾਂ ਜਿਹੜਾ ਆਹ ਕਲਾਕਾਰ ਹੈ ਇਹਨਾਂ ਹੁਣ ਗਾਂਗਨਸੀ ਕਲਾਕਾਰਾਂ ਨੂੰ ਪਾਣੀ ਚ ਨਰੋਵਾ ਇਹ ਗਾਨਸੀ ਹੁਣ ਕਲਾਕਾਰਾਂ ਨੂੰ ਪ੍ਰਚਾਰ ਕਰਾਉਣਗੇ ਇਹ ਕਲਾਕਾਰਾਂ ਨੇ ਕੀ ਕਰਨਾ ਕਹਿੰਦਾ ਇਹਨੂੰ ਸਰਕਾਰ ਬਣਾਓ ਹਰੇਕ ਮਹੀਨੇ ਮੈਂ ਖਾੜਾ ਲਵਾਇਆ ਕਰਾਂ ਉਹ ਤੋਂ ਮੈਂ ਭੰਦਾ ਜੀ ਇੰਟਰਵਿਊ ਸੁਣੀ ਤੇ ਮੈਂ 10 ਮਿੰਟ ਗੱਲਾਂ ਵਹਿ ਕੇ ਹੱਸਿਆ ਮੈਂ ਭੜਵਾ ਜੀ ਖਾੜਾ ਲਵਾਉਣਾ ਤਾਂ ਮੈਨੂੰ ਇੱਕ ਨੰਬਰ ਤੇ ਫੋਨ ਕਰਦਾ ਮੈਂ ਹੁਣੇ ਪੈਸੇ ਦਾ ਖਾੜਾ ਲਾਉਣਾ ਖਾੜਾ ਲਾਉਣਾ ਇਹ ਤੱਕarni ਸਾਡਾ ਕੰਮ ਹੈ ਦੂਜੀ ਗੱਲ ਉਹਨਾਂ ਨੇ ਕਿਹਾ ਪਹਿਲੇ ਇੱਕ ਕਲਾਕਾਰ ਕਿਥੋਂ ਲਿਫਰੀ ਕਰ ਲੈਣਗੇ ਮਾਂ ਦੇ ਢੱਡੋਂ ਕੋਈ ਦਿੱਤਾ ਲੈ ਕੇ ਨਹੀਂ ਚੰਦੜ ਜੋ 2012 ਦੇ ਵਿੱਚ ਜਿਵੇਂ ਮੇਰੇ ਵੱਡੇ ਭੈਣ ਜੀ ਕਹਿੰਦੇ ਸੀ ਰਾਜੇ ਆਪਣੇ ਨੂੰ ਮੇਰੇ ਦਾਸਾ ਹੁੰਦਾ ਸੀ ਬੰਦਾ ਕਹਿੰਦਾ ਜਦੋਂ एक ਇਨਸਪੀਰੇਸ਼ਨ है, मेरा ਭਾਈ ਹੈ ਉਹ ਲਾਈਵ ਕਰਨ ਲੱਗਿਆ ਕੁਝ ਦਿਨ ਪੁਲੇ ਸ੍ਰੀ ਗੁਰੂ ਜੀ ਨੇ ਸਿਖਰੇਆ ਮੇਰੀ ਵਜਾ ਕਰਕੇ ਤੇ ਬਾਲਾ ਸਾਹਿਬ ਕਹਿੰਦੇ ਗਲਾਗਲ ਸਿਆਸਤ ਚ ਕੀ ਕੰਮ ਮੈਂ ਛੋਟੀ ਜਿਹੀ ਐਗਜ਼ਾਮਪਲ ਯਾਦ ਕਰਾਂ ਉਹ ਜਨਮਾਂ ਨੂੰ ਅੱਜ ਤੋਂ 10 12 ਮਾਰ ਪਹਿਲਾਂ ਸੰਸਦ ਦੇ ਵਿੱਚ ਨਾ ਚੰਨੀ ਸਾਹਿਬ ਨੇ ਇੱਕ ਗੱਲ ਕਹੀ ਸੀ ਜਦ ਹੀ ਸਾਹਮਣੇ ਉਹਨਾਂ ਦਾ ਜਵਾਬ ਦਿੱਤਾ ਸਾਰੀ ਪਾਰਟੀ ਨੇ ਉਹਨਾਂ ਦੇ ਸਾਰੇ ਬੰਦੇ ਨੇ ਕਿਹਾ ਮੁੱਖ ਮੰਤਰੀ ਸਾਹਿਬ ਬਾਰਤ ਸਾਹਿਬ ਮੈਂ ਸਾਹਮਣੇ ਕੀ ਗੱਲ ਕਰਦਾ ਨਹੀਂ ਕਿ ਬੰਦੇ ਨੇ ਮੈਂ ਖੁਦ ਨਹੀਂ ਬੋਲਣਾ ਚਾਹੁੰਦਾ ਕਿਸੇ ਬਾਰੇ ਉਹਨਾਂ ਨੇ ਕੀ ਕੀਤਾ त्यांनी ਸਾਦਾ ਮਜ਼ਾਕ ਉਡਾਇਆ ਫਸੇ ਉਹ ਵੀ ਬਹੁਤ ਨਾ ਮੁਯਾਬਲੇ ਮੁੱਖ ਮੰਤਰੀ ਬਣ ਕੇ ਟੱਕਰਦਾ ਸੋ ਇਹ ਬਹੁਤ ਬੜੀ ਐਗਜ਼ਾਮਪਲ ਹੈ ਦੇਖੇ ਕਿਹੜਾ ਬੰਦਾ ਕਦੋਂ ਤੋਂ ਲੋਕੀ ਕੀ ਬਣ ਕੇ ਲੱਗਦਾ ਹੈ ਕਿ ਕਿਸੇ ਨੇ ਇੱਥੇ ਗਦਾਵਾ ਨਹੀਂ ਮਿਲਿਆ ਹੋਇਆ ਵੀ ਕੌਣ ਮੁੱਖ ਮੰਤਰੀ ਬਣ ਕੌਣ ਇੱਥੇ ਐਮਐਲਏ ਬਣ ਇਹ ਤੁਸੀਂ ਬਣਾਉਂਦੇ ਹੋ ਬਾਨਾ ਸਾਹਿਬ ਤੁਸੀਂ ਮੇਰੇ ਬਹੁਤ ਬੜੇ ਹੋ ਰਿਸਪੈਕਟਡ ਹੋ ਪਰ ਨਾ ਮੈਂ ਤੁਹਾਇ ਜਨਾਜ਼ਾ 10-15 ਦਿਨ ਮੈਨੂੰ ਮੈਨੂੰ ਪਤਾ ਸੀ ਮੈਂ ਛੋੜਾਂ ਮੈਂ ਧਿਆਨ ਨਾਲ ਬੋਲ ਰਿਹਾ ਸੀ ਪਰ ਹੌਲੀ-ਹੌਲੀ ਰਾਜੇਵਾਜੀ ਸੈਕਸ਼ਨ ਨੂੰ ਨਿਆ ਇਹਨਾਂ ਦੀ ਸੰਗਤ ਹੋਈ ਸਾਲਾਂ ਦੀ ਤੋਂ ਨਸਾਲਾਂ ਮੇਨ ਵਾਲਾ ਹੋਇਆ ਤੇ ਸਿੱਖਿਆ ਕਿ ਇਹ ਬੋਲੇ ਬਣਾ ਠੀਕ ਨਹੀਂ ਹੋਣਗੇ ਛੋ ਭਰਤ ਸਾਹਿਬ ਮੈਂ ਕਲਾਕਾਰਾਂ ਕਲਾਕਾਰ ਰਹੂੰਗਾ ਉਹਦੇ ਨਾਲ ਨਾਲ ਮੈਂ ਆਮ ਘਾਟਾ ਪੁੱਤਾ ਮੇਰੇ ਬਾਪ ਕੋਲੇ 7 ਕਨੇ ਜ਼ਮੀਨ ਸੀ ਮੈਂ ਕੋਈ ਬਸਾਂ ਚਲਾ ਕੇ ਨਹੀਂ ਬਣਾਈ ਮਿਹਨਤ ਕੀਤੀ ਹੈ ਹੱਕ ਦੀ ਰੋਟੀ ਕਮਾਈ ਅੱਜ ਸਾਰੀ ਦੁਨੀਆ ਜਾਣਦੀ ਆ ਨਾਮ ਮੇਰਾ 2012 ਦੇ ਵਿੱਚ ਪਿੰਡ ਦੇ ਵਿੱਚ ਆਇਆ ਸੀ ਉਹ ਕਹਿੰਦੇ ਹੁੰਦੇ ਭੰਜਾਂ ਦੇ ਪਤੀਲੇ ਵਾਂਗ ਮੰਨਣਾ ਕਾਣਾ ਸਾਲਾਂ ਦੇ ਵਿੱਚ ਮਾੜ ਕੇ ਰੱਖਤੀ ਇਹ ਨਹੀਂ ਪਤਾ ਅਗਲੀ ਵਾਰੀ ਤੁਹਾਨੂੰ ਮੈਂ ਵੀ ਕੀ ਬਣ ਕੇ ਟੱਕਰਾਂ ਜੋ ਕਦੇ ਵੀ ਕਿਸੇ ਆਦਮੀ ਨੂੰ ਕਦੇ ਵੀ ਕਿਸੇ ਆਦਮੀ ਨੂੰ ਛੇਤੀ ਦੀ ਉਮਰ हो ਹੋ है ਹੈ ਸ਼ਾਇਦ ਉਹਦਾ ਪ੍ਰਦਾਨ ਚੈਨਾ ਉੱਪਰ ਨਹੀਂ ਹੋਇਆ ਹੋਣਾ ਪਰ ਕਦੇ ਵੀ ਕਿਸੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ 2012 ਦੇ ਵਿੱਚ ਜੇ ਰਾਜਾ ਵੀ ਇੱਥੇ ਬਣਾ ਸੀ 2021 ਦੇ ਵਿੱਚ ਇੱਥੇ ਸਤੂ ਮੂਸਿਆ ਦਾ ਘਰ ਹੈ ਤੇ 2027 ਦੇ ਵਿੱਚ ਨਾ ਤੁਹਾਡੇ ਸਾਰਿਆਂ 'ਚ ਕੋਈ ਨਾ ਕੋਈ ਇੱਥੇ ਬਣਾ ਹੋ ਸਕਦਾ ਹੈ ਠੀਕ ਹੈ ਨਾ ਜੀ ਤੁਸੀਂ ਜਿੰਨੇ ਮੇਰੇ ਯੰਗ ਵੀਰ ਭਰਾ ਜਿਵੇਂ ਬੈਠੇ ਹੋ ਮੈਂ ਤੁਹਾਨੂੰ ਬਸ ਛੋਟਾ ਨਹੀਂ ਸਮਝਣਾ ਕਿਉਂਕਿ ਇਨਸਾਨ ਹੀ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ ਦਾ ਦਛਨਾ ਜਾਂ ਕਿਤੇ ਮੈਦਣਾ ਹੋ ਸਕਦਾ ਲੱਗਾ ਨੂੰ ਤੁਹਾਡੇ ਨੂੰ ਕੋਈ ਵੀ ਹੋ ਸਕਦਾ ਗਲਤੀ ਭਾਤੀ ਕੁਛ ਗਲਤ ਬੋਲਿਆ ਗਿਆ ਹੁਣ ਮਾਫ ਕਰਿਓ ਤੇ ਮੇਰੀ ਗੋਦੇ ਪਰਵਾਣ ਕਰਿਓ ਸ਼੍ਰੀ ਗਾਇਬੁਰ ਜੀ ਕਹਾਥਾ ਹੈ ਸ਼੍ਰੀ ਗਾਇਬੁਰ ਜੀ ਦੀ ਕਥਾ ਹੈ ਲਾਇਆ ਮੈਨੂੰ ਕਰਕੇ ਰਹਿਣ ਗਈ ਇਹਨਾਂ ਸਿੱਧੂ ਮਕਸਦਾ ਨੂੰ ਮਾੜਾ ਜਨਾ ਕੇ ਜਣਾ ਮੈਂ ਗਾਣਾ ਸਰਾਗੇ ਤੋਂ ਗਾਣਾ ਨਹੀਂ ਚਲਾਗੇ ਨੋ ਮੇਰੇ ਭਰਾ ਨੂੰ ਇਤੋਂ ਤਕੜਾ ਕਰੋ ਖਾੜਾ ਲੱਗੇ ਜਾਊਗਾ ਫਰੀ पिछले 3 ਮਹੀਨਿਆਂ ਦੇ ਵਿੱਚ ਵਿੱਚ ਜੋ ਚਰਨਜੀਤ ਸਿੰਘ ਚੰਨੀ ਜੀ ਨੇ ਪੰਜਾਬ ਵਾਸਤੇ ਹਿਸਟੋਰਿਕ ਫੈਸਲੇ ਲਏ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਰਹਲੀਆਂ ਕਾਲੀਆਂ ਨੇ ਵੀ ਹੁੰਦੀ ਹੈ ਪਿੱਛੇ ਜੇ ਅੰਦਰ ਹੋ ਕੇ ਹੱਟੀ ਹੈ ਆਮ ਆਦਮੀ ਵਾਲੇ ਨੇ ਵੀ ਹੁੰਦੀ ਅੱਜ ਕਰਮਾਂ ਦੇ ਲੋਕ ਇਸ ਤਰ੍ਹਾਂ ਜਾਂਦੇ ਜਿੱਤਰਾ ਭੋਗ ਪਰ ਜਾ ਰਹੇ ਹੁੰਦੇ ਤੇ ਤੁਸੀਂ ਇਸ ਤਰ੍ਹਾਂ ਆਏ ਜਿੱਤਰਾ ਵਿਆਹ ਪਰ ਜਾ ਰਹੇ ਹੋ ਉਹ ਬੜਾ ਬੜਾ ਧੰਨਵਾਦ ਹੈ ਬੜਾ ਤੁਸੀਂ ਪਿਆਰ ਦਿੱਤਾ ਮੈਨੂੰ ਕਹਿੰਦੇ ਜੀ ਇਹ ਮੱਝਾਂ ਵਿੱਚ ਹੋ ਲੈਂਦਾ ਇਹ ਮੱਝੇ ਹੀ ਗੁੰਨ ਲੈਂਦਾ ਇਹ ਯਾਰ ਇਹ ਆਪਾਂ ਸਾਰੀ ਕਰ ਲੈਂਦੇ ਕੰਮ ਜਿਹੜੇ ਪੇਟੂ ਰੋਗ ਹੈ। ਲੇਕਿਨ ਅਜੇ ਮੈਂ ਇੱਕ ਗੱਲ ਤਾਂ ਇਹਨੂੰ ਦੱਸੀ ਹੋਣੀ ਵੀ ਮੈਂ ਜਿਹੜੀ ਕਰ ਦਿਨ ਤੇ ਸ਼ੁਰੂ ਹੋਈ ਹੈ। ਇਹਨਾਂ ਨਾਲ ਪੂਰੇ ਪੂਰੇ ਭਜਾ ਵੀ ਹੁੰਦੇ। ਹੁਣ ਤੁਸੀਂ ਮੈਨੂੰ ਦੱਸੋ ਦੇਖਦਾ ਕਿਤੇ ਬਜੇਡੀਆਂ ਪੰਜਾਬ ਦੇ ਵਿੱਚ। जिना लोकां ने मामा दिया बर्बाद करे जिना नौजवानी नु नशाज गाड़या है जिना लोकां ने मेरे पंजाब दी अर्थ व्यवस्था नु बिगाड़या है जेडे लोग जिम्मेवार है पंजाब दे ਦੇ ਸੁਦਾਗਰ ਨਸ਼ੇ ਬਰੋੜ ਵਾਲੇ ਉਹਨਾਂ ਲੋਕਾਂ ਨੂੰ ਆ ਜਗਤਾਂ ਨੂੰ ਨੀਂਦ ਨਹੀਂ ਆਉਂਦੀ ਭੱਜੇ ਹੋਏ ਆ ਪੰਜਾਬ ਛੱਡ है ਔਰ ਜਿੰਨੇ ਵੀ ਇਹ ਟੋਟੇ ਉਹਨਾਂ ਨੂੰ ਉਲਾਜ ਕਰਤਾ ਸੀ ਇਹਨਾਂ ਨੂੰ ਬਾਹਰ ਨਾ ਜਾਣ ਦੇਉਂਦੇ ਦੇਖ ਕੇ ਪਿਛੇ ਜੇ ਗੁਰਦੀਪ ਬਾਵੇ ਦਾ ਗੀਤ आया ਤੇ ਬਾਦਲਾ ਦੀ ਸਰਕਾਰ ਸੀ ਕਹਿੰਦਾ ਸਰਕਾਰਾਂ ਹੀ ਬਕੌਂਦੀਆਂ ਨੇ ਚਿੱਟਾ ਐਵੇਂ लोग ਛੜਿਆ ਆ ਬਿੱਕਦਾ ਲੋਕ ਗੀਤ ਬਣ ਗਏ ਇਹਨਾਂ ਦੇ ਕਾਰਨਾਮੇ ਨੇ ਇਹਨਾਂ ਦੇ ਕਤੂਤਿਆਂ ਨੇ ਲੋਕਾਂ ਨੇ ਗੀਤ ਗਾਏ ਸਰਕਾਰਾਂ ਬਦਨਾਮ ਹੋਈਆਂ ਅਕਾਲੀ ਦਾ ਬਦਨਾਮ ਹੋਇਆ ਇਹਨਾਂ ਨੇ ਤੇ ਅੱਜ हाथ ਨੂੰ ਹੱਥ ਪਿਆ ਹੁਣ ਪੂਰਾ ਕਾਰਵੜਾ ਹੈ ਹੁਣ ਕਹਿੰਦੇ ਜੀ ਇਹ ਸਾਡੇ ਨਾਲ ਬੰਡੈਕਟਰ ਕਰਦੇ ਇਹ ਐਸੀ ਕਾਰਵਾਈ ਨਹੀਂ ਕੀਤੀ ਇਹਨਾਂ ਦੀ ਆਪਣੀ ਸਰਕਾਰ ਬਾਦ ਇਹ ਕਾਰਵਾਈ ਸ਼ੁਰੂ ਹੋਈ ਹਾਈ ਕੋਰਟ ਦੇ ਆਦੇਸ਼ ਹੋਏ ਹੈ ਕਿ ਨਖੇ ਤੇ ਸੁਨਾਦਰ ਨੂੰ ਨਿਬਾਹੋ ऐसी हाई कोर्ट ਦੇ ਹਦੇਸ਼ਾਂ ਦੇ ਕੰਮ ਕਰ ਰਹੇ ਕਾਨੂੰਨ ਆਪਣਾ ਲੇਕਿਨ ਸਾਡੇ ਤੋਂ ਪਹਿਲਾਂ ਸਾਡੇ ਵਾਲੇ ਵੀ ਇਹਨਾਂ ਨਾਲ ਮਿਲਿਏ ਹੋਏ ਸੀ ਅਜਾਦ ਹੁਣ ਮਜੀਠੀ ਪਰਚਾ ਦੱਡੋਇਆ ਕੈਪਟਨ ਦਾ ਵੀ ਪਿਆਲ ਆ ਗਿਆ ਕਹਿੰਦਾ ਜੀ ਗਲਤ ਹੋਇਆ ਕਿਉਂਕਿ ਚਾਤੀ ਉਹਦੇ ਜੇ ਬਣੇ ਹੋਏ ਇਕੱਠੇ ਸੀ ਜਿਸੇ ਕਰਕੇ ਕਿ ਤੁਸੀਂ ਸੱਚ ਨੂੰ ਸੱਚ ਨਹੀਂ ਕਹਦੇ ਤੁਸੀਂ ਮਿਲ ਕੇ ਉੱਤਰ ਘਾਟੋ ਮੇਰੀ ਵਾਰੀ ਇੱਕ ਜਣਾ ਕੋ ਕੁਰਸੀ 'ਤੇ ਚੜ ਜਾਂਦਾ ਇੱਕ ਜਣਾ ਉਤਰ ਜਾਂਦਾ ਮੇਰੀ ਮੁਖਤਰਾ ਖੇਡਦੇ ਆ ਲੇਕਿਨ ਪੰਜਾਬ ਦੇ ਲੋਕਾਂ ਨੂੰ ਕੋਈ ਮੌਕਾ ਨਹੀਂ ਨਜਵਾਨਾਂ ਸਾਹੀ ਉਹ ਅਮੀਰ ਲੋਕ ਜਿਨ੍ਹਾਂ ਕੋ ਅੰਤ ਦਾ ਪੈਸਾ ਹੈ ਅਮੀਰ ਲੋਕਾਂ ਦੇ ਨਾ 10000 ਏਕੜ ਜ਼ਮੀਨ ਹੈ ਬਾਦਲਾ ਕੋਲ ਅਮੀਰ ਲੋਕਾਂ ਦੇ ਕੈਪਟਨ ਜਿਨ੍ਹਾਂ ਕੋ ਜਿਹੜਾ ਦਾ ਪਤਾ ਹੀ ਨਹੀਂ ਇਹਨਾਂ ਦੀ ਜਾਤ ਬਰਾਦਰੀ ਇਹਨਾਂ ਦਾ ਧਰਮ ਸਿਰਫ ਅਮੀਰੀ ਹੈ ਇਹ ਅਮੀਰੀ ਦੇ ਨਾਲ ਇੱਕ ਦੂਜੇ ਦੇ ਨਾਲ ਖੇਡਦੇ ਹੈ ਆਪਣਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਕੋਈ ਧਰਮ ਦਾ ਫਿਕਰ ਨਹੀਂ ਹੈ ਬੇਅਦਮੀ ਦਾ ਕੋਈ ਨਹੀਂ ਕਰਿਆ ਪਰ ਬੇਅਦਮੀ ਇਹਨਾਂ ਨੇ ਕਰਾਈਆਂ ਮੈਂ ਜਦ ਆਪੋਜੀਸ਼ਨ ਦਾ ਲੀਡਰ ਸੀ ਜਾਰ 81 ਕੇ ਬੇਅਦਵਿਦੀ ਪੈੜ ਬਾਦਲਾਂ ਦੇ ਘਰ ਜਾਂਦੀ ਹੈ ਪਰ ਹੁਣ ਉਤਰ ਨੂੰ ਪੈੜ ਲੱਪਣ ਵਾਲੇ ਤੋਰੇ ਹੋਏ ਆ ਉਹ ਵੀ ਹੱਲ ਕਰਾਂਗੇ ਮਸਲਾ ਆ ਜਿਹੜੇ ਨਸ਼ੇ ਦੇ ਸਦਾਗਰ ਇਹਨਾਂ ਦਾ ਮਸਲਾ ਹੱਲ ਕਰਨ ਵੱਲ ਨੂੰ ਤੁਰ ਪਏ ਵਰਚਾਦਾਰੀ ਕਰਤਾ ਹੈ ਮਜੀਠੀ ਅਸਲੀਅਤ ਹੈ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਫਲਾਏ ਹੈ ਆਰਵਾਦੀ ਦੀ ਅਸਲੀਅਤ ਹੁਣ ਲੋਕਾਂ ਦੇ ਸਾਹਮਣੇ ਦੇਖਿਆ ਹੈ ਸਤਕਾਰਯੋਗ ਵੀਰੋ ਐਸੀ ਹੋ ਕੰਮ ਕਰਦੇ ਔਰ ਆ ਬੀਬੀ ਜੀ ਕਹਿ ਰਹੇ ਤੇ ਕਹਿੰਦੇ ਜੀ ਸਾਨੂੰ ਸੁਰੱਖਿਅਤ ਪੰਜਾਬ ਚਾਹੀਦਾ ਜੰਨੇ ਜੀ ਸੁਰੱਖਿਆ ਦਾਤੇ ਹੋ ਜਾਣਾ ਜਿਹੜੇ ਸੁਰੱਖਿਅਤ ਕਰਨੇ ਵਾਲੇ ਭਜਾ ਲੈਣੇ ਔਰ ਪੰਜਾਬ ਚੋਂ ਜਾਗ ਲੈ ਕੇ जिन्ना ने पंजाब नु गुरटया जिन्ना तो नश्या दा खतरा जिन्ना तो धर्म नु खतरा जिन्ना तो ਧੀਆਂ ਪੜਿਆਂ नु खतरा ओ ਪਜਾਨੇ ਆ ਰੋਡਾਂ ਲੇ ਕੇ ਉਹਨਾਂ ਦੇ ਪਿੱਛੇ ਪੱਜੇ ਹੋਏ ਮੈਂ ਧੰਨਵਾਦੀ ਆਪਣੇ ਹੋਮ ਮਿਨਿਸਟਰ ਦਾ ਜਿਹੜੇ ਕੇ ਦਿਨ ਰਾਤ ਮੇਰੇ ਨਾਲ ਲੱਗੇ ਅਸੀਂ ਰਾਤਾਂ ਜਾਗੀਏ ਦੇ ਨਹੀਂ ਨਾ ਲੋਕਾਂ ਨੂੰ ਸੌਣ ਦੇਣਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਦਸ਼ੇ ਬੁਲਾਏ ਐ ਤੇ ਬਿਆਦ-ਬਿਆ ਕਰਦੇ ਆ ਜੰਗਲ ਸਿੰਘ ਕਟੇ ਪਰੋ ਵੀਰੋ ਐਸੀ ਕੰਮ ਉਹ ਕਰਦੇ ਐ ਜਿਹੜੇ ਫੈਸੀ ਆਪਣੇ ਪਿੰਡੇ ਤੇ ਹਟਾਰੇ ਐ ਦੁੱਖ ਜਿਹੜੇ ਆਮ ਗਰੀਬ ਲੋ ਐਸੀ ਉਹਨਾਂ ਦਾ बिल आए ਆ ਪਿਛਲੇ ਦਿਨ ਡੇਡ ਬਿੱਲ ਆਏ ਹੋਏ ਸੀ ਸਾਡੇ ਹਰ ਕਿਸੇ ਦੇ 2 ਕਿਲੋਵਾਟ ਤੱਕ ਦੇ ਜਿਨ੍ਹਾਂ ਦੇ ਬਿਜਲੀ ਦੇ ਮੀਟਰ ਹੈ 55 ਲੱਖ ਪਰਿਵਾਰ ਹੈ 1500 ਕਰੋੜ ਰੁਪਇਆ ਮਾਫ ਕੀਤਾ ਸਾਰਿਆਂ ਦਾ ਬਿਜਲੀ ਦੇ ਬਿੱਲ ਵੱਡੇ ਵੱਡੇ ਆਉਦੇ ਮੈਂ 3 ਲੱਖ ਪਈਏ ਰੇਟ ਘਟਾਇਆ 1 ਕਿਉਨਿਟ ਦਾ ਅੱਗੇ ਇਹ ਕੰਮ ਕਰ ਰਹੇ ਆ ਪਾਣੀ ਦੀਆਂ ਟੈਂਕੀਆਂ ਫੋਟੇਟੀ ਲੱਗੀ ਵੀ ਪਿੰਡ ਦੀ ਸ਼ਹਿਰ ਦੀ ਇਹਦੇ ਉੱਪਰ ਜਿਹੜੀ ਮੋਟਰ ਲੱਗੀ ਵੀ ਹੈ ਪਿੰਡਾਂ ਵਾਲਿਆਂ ਤੋਂ ਪੈਸੇ ਨਹੀਂ ਸੀ ਦੇਪ ਜਾ ਰਹੇ ਕਿ 1250 ਕਰੋੜ ਰੁਪਇਆ ਪਿੰਡਾਂ ਦੀ ਪਾਣੀਆਂ ਦੀਆਂ ਟੈਂਕੀਆਂ ਦਾ ਮਾਫ਼ ਕਰਿਆ। ਪੁਰਾਣਾ ਵੀ ਲੀਕ ਮਾਰਦੀ ਅੱਗੇ ਨੂੰ ਵੀ ਟੈਂਕੀਆਂ ਦੇ ਪਾਣੀ ਮੋਟਰ ਜਿਹੜੀ ਉਹਦੇ ਤੇ ਲੱਗੀ ਤੇ ਰੁਪਏ ਦਾ ਬਿਲਾਉਂਦਾ ਸੀ ਤੁਹਾਡਾ ਹੁਣ ਸਿਰਫ 50 ਰੁਪਏ ਆਇਆ ਕਰਨਾ। ਪੁਰਾਣੇ ਵੀ ਤੁਹਾਡੇ ਮਾਫ਼ ਕਰਦੇ ਐ ਸਾਰੇ ਪਾਣੀ ਦੇ ਪਿੰਡਾਂ ਦੇ ਲੋਕਾਂ ਨੇ, ਸ਼ਹਿਰਾਂ ਦੇ ਲੋਕਾਂ ਨੇ ਪੁਰਾਣੇ ਬਿਜਲੀ ਤੇ ਪਾਣੀ ਦੇ ਕੈਸਿਮੇਰ ਦੇ ਬਿਰਨੇ ਨਹੀਂ ਦੇਣੇ ਮਾਫ ਕਰਦੇ ਕਹਿੰਦੇ ਜੀ ਲਾਲ ਲਾਗੂ करता ਕਰਦਾ ਸਿਰ ਬਰਾਰ ਕਰਦਾ ਲੇਕਿਨ ਤੁਹਾਡੇ ਬੇਲਾ ਜੀ ਇੱਕੇ ਆ ਗਿਆ ਪਰਣਾ ਬਤਾਇਆ ਨਹੀਂ ਦੇਣਾ ਪਾਣੀ ਤੇ ਪਕਾਇ ਨਹੀਂ ਦੇਣੇ ਸਿਮਰੇ ਤੇ ਡਰਾਮਾ ਪਰ ਉਹ 10000 ਰੁਪਿਆ ਮੌਕੇ ਪਰ ਵੱਜਦਾ ਜਿਹੜੇ ਕਹਿੰਦੇ ਏ ਲਾਗੂ ਨਹੀਂ ਕਰਦਾ ਉੱਥੇ ਜਾ ਕੇ ਦੇਖੀ ਜਿਹੜੇ ਕਹਿੰਦੇ ਲਾਗੂ ਨਹੀਂ ਕਰਦਾ 350 ਲੀਟਰ 500 ਰੁਪਿਆ ਵੱਜਦਾ ਪੈਟਰੋਲ ਦਾ ਰੇਟਾ ਦਰਿਆ ਪਰ ਸਾਡੇ 5 ਰੁਪਏ ਵਿਕ ਰਿਹਾ ਹੈ ਮੈਂ ਕਿਹਾ क्यों कर ਰਿਹਾ ਮੈਂ क्योंकि ਇਹ ਤਕਲੀਫਾਂ ਮੈਂ ਆਪਣੇ ਪਿੰਡੇ ਤੇ ਹਟਾਈਆਂ ਮੈਨੂੰ ਪਤਾ ਹੈ ਜਦ ਗਰੀਬ ਦਾ ਕੋਠਾ ਚੋਂਦਾ ਤਾਂ ਕਿਤੇ ਪਰਾਤ ਰਖੀ ਪੈਂਦੀ ਕਿਤੇ ਕੋਲੀ ਰੱਖਦਾ ਕਿਤੇ ਤੁੰਗੀ ਰੱਖਦਾ ਕਿਤੇ ਗੜਵੀ ਰੱਖਦਾ ਇਹਨਾਂ ਨੂੰ ਕਿਹਾ ਬਣਾਏ ਕੀ ਤਰੀਕੇ ਦੇ ਨਾਲ ਮੇਂ ਮਿਆ ਤਾਂ ਖੁੱਟੜ ਜਾਂਦੀ ਪੰਜਾਬ ਨੂੰ ਲੁੱਟਣ ਵਾਸਤੇ ਮੈਂ ਕਿਹਾ ਉਹ ਚਿੱਟੇ ਅੰਗਰੇਜ਼ ਤੇ ਕાળા ਅੰਗਰੇਜ਼ ਕਹਿੰਦਾ ਮੈਨੂੰ ਕਾਲਾ ਅੰਗਰੇਜ਼ ਕਹਿੰਦਾ ਮੈਨੂੰ ਕਾਲਾ ਕਹਿੰਦਾ ਮੈਂ ਕਿਹਾ ਚਿੱਟਾ ਕਹਿੰਦੇ ਨੇ ਚਿੱਟਾ ਅੰਗਰੇਜ਼ ਕਹਿੰਦੇ ਨੇ ਹੈ ਤਾਂ ਅੰਗਰੇਜ਼ੇ ਹੈ ਤਾਂ ਬਾਹਰ ਗਿਆਏ ਸਾਡੇ ਪੰਜਾਬੀ बहुत ਦੰਗੇ ਮਾਰਨੇ ਦੇ ਪਿਛਲੇ ਇਲੈਕਸ਼ਨ ਦੇ ਪਹਿਲਾਂ ਮਜੀਠੀਏ ਦਾ ਇਹ ਕਹਦਾ ਕਿ ਮਜੀਠੀਏ ਉਹ ਕਰਦਾਂਗੇ ਚਿੱਟੇ ਵਾਲਿਆਂ ਨੂੰ ਬਖਸ਼ਾਂਗੇ ਢੀ ਇਹਨਾਂ ਨੇ ਚਿੱਟਾ ਵੇਚਿਆ ਬੜਿਆ ਕੁਝ ਕਿਹਾ ਲੇਕਿਨ ਗੱਲ ਚੋੜ ਹੋ ਗਈ ਤਾਂ ਇਹੇ ਕੇਜਰੀਵਾਲ ਨੇ ਸਾਹਮਣੇ ਖੜ ਕਿਆ ਦੇ ਕੇਂਦਰੀ ਵਾੜ ਮਾफी ਮੰਗੇ ਪੱਜ ਗਿਆ ਤੇ ਮੈਨੂੰ ਮਜੀਠੀਏ ਤੋਂ ਅੱਜ ਅਸੀਂ ਪਰਚਾ ਦਰਜ ਕਰਿਆ ਮਜੀਠੀਏ ਤੇ ਮਾफी ਮੰਗੋ ਤੁਸੀਂ ਪੰਜਾਬ ਤੋਂ ਕੇਂਦਰੀ ਵਾੜ ਭਗਵਾਨ ਤਮਾਨ ਆਮ ਆਦਮੀ ਪਾਰਟੀ ਅੱਜ ਪੰਜਾਬ ਦੇ ਲੋਕਾਂ ਤੋਂ ਮਾफी ਮੰਗੇ ਕਿ ਐਸੀ ਮਜੀਠੀਆਂ ਤੋਂ ਗਲਤ ਮਾफी ਮੰਗੀ ਸਾਨੂੰ ਮਾਫ਼ ਕਰ ਦਿਓ ਐਡੀ ਹਿੰਮਤ ਹੈ ਲੋਕਾਂ ਦੀ ਅੱਜ तक ਕਾਰਵਾਈ हो ਸੀ ਜਿੱਤ ਕੇ ਤੇ ਸਾਡੇ ਕੈਪਟਨ ਨੂੰ ਵੀ ਕਰਨੀ ਪੈਣੀ ਸੀ ਜੇ ਕਿਤੇ ਕੇਜਰੀਵਾਲ ਮਾਫੀ ਮੰਗ ਕੇ ਨਾਂ ਭੱਜਦਾ ਔਰ ਇਹ ਭਗਵੰਦ ਮਾਨ ਕੇਜਰੀਵਾਲ ਦੇ ਨਾਲ ਸਾਥ ਨਾ ਦਿੰਦਾ ਮਾਫੀ ਦੇ ਵਿੱਚ ਤਾਂ ਅੱਜ ਤੱਕ ਪਹਿਲੀ ਕਾਰਵਾਈ ਹੋਣੀ ਸੀ ਇਹ ਆਮ ਆਦਮੀ ਪਾਰਟੀ ਵਾਲੇ ਇਹ ਤਾਂ ਨਕਲੀ ਆਪ ਆਦਮੀ ਹੈ ਮੈਂ ਕਿਹਾ ਅੱਛਾ ਕਰੇ ਗੁਟੀਂਡਾ ਖੇਲੇ ਕਰੇ ਪਿੰਡਾਂ ਵਿੱਚ ਡੁੱਗੜ ਮਿੱਟੀ ਵਿੱਚੋਂ ਖੇលਿਆ ਕਰੇ ਇਹ ਹੀ ਤਾਂ ਠੀਕ ਹੈ ਬਗਾਲੀ ਐ ਐਸੀ ਯਾਰ ਪੈਣੂ ਮਤੇ ਐਸੀ ਗਰੀਬੀ ਚ ਬੜੇ ਐ ਸਾਨੂੰ ਬੜਾ ਐ ਐਸੀ ਬਾਂਦਰ ਕੀ ਲਈ ਖੇលਦੇ ਰਹੇ ਆਲੋਕੀ ਦੇ ਵਿੱਚੋਂ ਗੋਲਾ ਬਣਾ ਕੇ ਵਿੱਚ ਜੁੱਤੀਆਂ ਰੱਦ ਲੈਂਦੇ ਨੇ ਆਰੇ ਇੱਕ ਕੇਦਰੀ ਵਾਲਾ ਵਿੱਚ ਮਰ ਗਿਆ ਵਿੱਚ कोर्ट ਦੇ ਵਿੱਚ ਬਰਿਆੜੀ ਕਰਿਆ ਕਿ ਜੀ ਮੈਂ ਇਹਨੂੰ ਦੇਖ ਲਊਗਾ ਚਾਰ ਦਿਨ ਬਾਅਦ ਸਮਝੌਤਾ ਲਿਖੇ ਲੇਤਾ ਸਮਝੌਤਾ ਕਰਕੇ ਭੱਜ ਗਿਆ ਮਾਫੀ ਮੰਗ ਕੇ ਭੱਜ ਗਿਆ ਹੁਣ ਆਮ ਆਦਮੀ ਪਾਰਟੀ ਵਾਲੇ ਕਿਸ ਮੂੰਹ ਨਾਲ ਪੰਜਾਬ ਚ ਆਉਣਗੇ ਕੀ ਤੁਸੀਂ ਨਸ਼ੇ ਵੇਚਣ ਵਾਲੇ ਸੁਦਾਗਰਾਂ ਸਾਨੂੰ ਪਤਾ ਹੈ ਗਰੀਬ ਆਦਮ ਦਾ मुंडा रात ਮੁੰਡਾ ਰਾਤ ਨੂੰ ਪਾਣੀ ਲਾਉਣ ਜਾਂਦਾ ਹੈ ਪਰ ਅਜੇ ਖਾਣ ਵੀ ਨਹੀਂ ਪਈ ਹੁੰਦੀ ਜੇਲੀ ਹੋਈ ਹੁੰਦੀ ਕਿ ਬਿਜਲੀ ਚਲੇ ਜਾਂਦੀ ਮੈਨੂੰ ਪਤਾ ਕੀ ਤਰ੍ਹਾਂ ਦਿੱਕਤ ਆਉਂਦੀ ਹੈ ਮੈਨੂੰ ਪਤਾ ਹੈ ਗਰੀਬ ਮੀਡਲ ਕਲਾਸ ਦਾ ਨੌਜਵਾਨ ਕਿਸ ਤਰ੍ਹਾਂ ਔਖਾ ਹੁੰਦਾ ਮੈਂ ਉਹਨਾਂ ਦੀ ਸ਼ਿਫਾਰਿਸ਼ ਹੈ ਜਿਨ੍ਹਾਂ ਦੀ ਕੋਈ ਸ਼ਿਫਾਰਿਸ਼ ਨਹੀਂ ਮੈਂ ਉਹਨਾਂ ਦੀ ਸ਼ਿਫਾਰਿਸ਼ ਹੈ ਜਿਹੜੇ ਉਹ ਦਰਖਤ 'ਤੇ ਬੈਠ ਕੇ ਮੈਨੂੰ ਦੇਖਣ ਆਏ ਹੋਏ ਜਿਨ੍ਹਾਂ ਨੂੰ ਰੈਲੀ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹ ਦਰਖਤ 'ਤੇ ਬੈਠੇ ਸਤਕਾਰਯੋਗ ਵੀਰੋ ਮੇਰੇ ਇੰਦਰ ਦਰਦ ਦੇ ਧੀਵੀ ਦਾ ਮੀਡਲ ਕਲਾਸ ਦੇ ਨੌਜਵਾਨਾਂ ਦਾ ਮੈਨੂੰ ਪਤਾ ਹੈ मैं ਇੱਕ ਪਰਿਵਾਰ ਚੋਂ पिछे ਰਾਤ ਸ਼ਾਮ ਨੂੰ ਗਿਆ 8:30 ਵਜੇ ਰੋਟੀ ਖਾਣ ਖਾ ਲਈ ਉਹਨਾਂ ਦੇ ਘਰ ਕਿਸਾਨਾਂ ਦੇ ਹੋਰ ਕੀ ਉਹੀ 15 ਏਕੜ ਜ਼ਮੀਨ ਹੈ ਲੇਕਿਨ ਕਾਤੇ ਖਲੇ ਦਬੇ ਹੋਏ ਪਤਾ ਕੀ ਹੈ ਐਸਾ ਨਹੀਂ ਹੈ 15 ਏਕੜ ਵਾਲੇ ਕਿਸਾਨ ਦਾ ਵੀ ਇਹ ਹਾਲ ਹੈ ਕਿਉਂਕਿ ਇਹ ਚੀਜ਼ਾਂ ਨੂੰ ਇਹਦੇ ਚ ਕੱਢਣਾ ਹੈ ਸਮਾਂ ਹੀ ਬਹੁਤ ਥੋੜਾ ਮਿਲੇ ਹੈ ਲੇਕਿਨ ਇਹ ਸਮੇਂ ਦੇ ਵਿੱਚ ਪੂਰਾ ਸਾਧ ਪਿਓ ਕਰ ਰਿਹਾ ਹੈ ਰਾਤ ਨੂੰ ਦਿਨ ਨੂੰ ਹਰ ਟਾਈਮ ਹਾਜ਼ਰ ਪਹਿਲਾਂ ਪੁੱਛਦੇ ਸੀ ਯਾਰ ਮੁੱਖ ਮੰਤਰੀ ਜਾਗਦਾ ਕਰਦਾ ਕੈਪਟਨ ਬਾਰੇ ਪੁੱਛਦੇ ਸੀ ਹੁਣ ਕਿਸੇ ਨੂੰ ਹੈ ਨਹੀਂ ਪਤਾ ਉਹਨੇ ਸੋਚਨੇ ਆ ਰਹੇ ਨੇ ਇਹਦਾ ਕਿ ਅਧਰੀਏ ਦੰਦਾਂ ਵਿੱਚ ਜੀਬ ਲਈ ਬੈਠੇ ਐ ਬਾਦਲ ਕਿ ਕਿਸ ਤਰ੍ਹਾਂ ਫਸ ਗਏ ਕਿ ਹਜ਼ਾਰ ਬੰਦਾ ਆ ਗਿਆ ਸਾਡੀ ਬੇਅਦਵੀ ਨਹੀਂ ਕੱਢ ਰਿਹਾ ਤੇ ਸਾਡੇ ਨਸ਼ੇ ਨਹੀਂ ਕੱਢਦੇ ਔਰ ਆਮ ਆਦੀ ਪਾਰਟੀ ਵਾਲੇ ਯਾਰ ਤੁਹਾਨੂੰ ਪੰਜਾਬ ਚ ਕੋਈ ਬੰਦਾ ਹੀ ਨਹੀਂ ਮਿਲਦਾ ਹਰ ਜਿਹੜਾ ਉਹ ਹਰਦੇ ਅਗੇ ਕਿੰਨਾ ਰਾਜ ਕਰ ਲੂਗੇ ਕੋਈ ਸਾਹਮਣਾ ਕਰਤੀ ਹੈ ਜਿਹੜਾ ਮਰਜੀ ਆ ਕੇ ਦੱਬ ਲਵੇ ਸਰਕਾਰਯੋਗ ਵੀਰੋ ਮੈਂ ਗੱਲਾਂ ਤਾਂ ਬਹੁਤ ਕਰਨੀਆਂ ਪਰ ਤੁਹਾਨੂੰ ਸਤਾਇਆ ਹੀ ਬਹੁਤ ਆ ਸਾਡੇ ਬੰਦਿਆਂ ਨੇ ਯਾਰ ਬੰਦਾ ਤੁਹਾਡਾ मैं ज्यादा ਗੱਲਾਂ ਨਹੀਂ ਕਰਨੀਆਂ ਇਹ ਮੇਰਾ ਭਰਾ ਹੈ ਬੈਠੋ ਨਹੀਂ ਇੱਕ ਦਾ ਦੱਸਦਾ ਕਿ ਇਹ ਮੇਤੇ ਖਾਲੀ ਕਾਲੇ ਪਰ ਘੁੱਟਾ ਲਵਾ ਦਰ ਜਿੱਥੇ ਮਰਦੀ ਲੋ ਅਲੋ ਥੋ ਮਰਦੀ ਕਰ ਸਕਦਾ ਇਹ ਲੀਡਰ ਇੱਕ ਦਿਨ ਮੇਰੀ ਯਾਰ ਰੱਖਿਓ ਗਾ ਲੂ ਇਹ ਇੱਕ ਦਿਨ ਪੰਜਾਬ ਦਾ ਲੀਡਰ ਬਣੇਗਾ ਤੇ ਹਿੰਦੁਸਤਾਨ ਮੇਰਾ ਟ੍ਰਾਂਸਪੋਰਟ ਵਿਭਾਗ तेरे ਤੇਰੇ ਕੋਲ ਹੈ ਲੇਕਿਨ ਆ ਬਾਦ ਲਾ ਕੇ ਮਡੇ ਮਡੇ ਸ਼ੀਸ਼ੇ ਵਾਲੀਆਂ ਥਾੜੇ ਚ ਖੜੀਆਂ ਮਿਲਣ ਚਾਹੀਦੀਆਂ ਮਾਰੇ ਪੁੱਤਰੇ ਕਰ ਤੱਕ ਸੇਗ ਹਾਂ ਜਿਹੜੇ ਦੋਸਤੋਂ ਨਿੱਕ ਨਾ ਵੇ ਜਿਹੜੇ ਦੁਸ਼ਮਣੋਂ ਤੁਹਾਡਾ ਸੇਗ ਨਹੀਂ ਤਾਂ ਕੋਟਾ ਕੋਈ लेकिन ا تھوڑا جا پرے چلے جا لمبی کنی نو اینا سیک ماردا اے کوئی نہ ہو باادلا نو اینی تکلیف ہے کہ جم کتے دے گیا ا گیندڑ والے جڑا جیتے اے ایم ایل اے راجا پور دی ڈر دے اوں دے نام تو ਤੇ ਜਿਹੜੇ ਕੱਲੇ ਟੁਟਕਲੇ ਸਰਾ ਸਕਦੇ ਆ ਸਟੇ ਸਦਾ ਸਕਦੇ ਆ ਸਟੇਟ ਨਹੀਂ ਚਲਾ सो मैं ਮੈਂ ਤੁਹਾਡਾ ਬੜਾ ਧੰਨਵਾਦੀ ਆ ਤੁਸੀਂ ਬਹੁਤ ਪਿਆਰ ਦਿੱਤਾ ਸਤਿਕਾਰ देता है मैं कहना जी ਦਾਦੂ ਵਾਲੇ ਪਿੰਡ ਦਾ ਹੱਤਾਲ ਅਪਗ੍ਰੇਡ ਕਰਨਾ ਚਾਹੁੰਦੇ ਜਿਹੜਾ ਮਰਜੀ ਕਰਾਓ ਦੋਤਾ ਪਿੰਡ ਦੋਤਾ ਪਿੰਡ ਦਾ ਜਿਹੜਾ ਹੱਤਾਲ ਅਪਗ੍ਰੇਡ ਕਰਾਵੇਂ 5 ਕਰੋੜ ਰੁਪਇਆ ਤੁਹਾਡੇ ਅੱਗੇ ਨੂੰ ਹੋਲ ਤੇ ਇੱਕ ਗੱਲ ਮੈਨੂੰ ਦੱਸਣੀ ਹੈ ਕਿ ਕਿਸਾਨੀ ਦਾ ਬੜਾ ਘਾਣ ਘਿਆ ਹੈ ਕੇਂਦਰ ਸਰਕਾਰ ਨੇ ਸਾਡਾ 700 ਤੋਂ ਵੱਧ ਕਿਸਾਨ ਮਾਰਿਆ ਗਿਆ ਐ ਐਸੀ ਭਾਵੇਂ ਲਏ ਕਾਨੂੰਨ ਲੇਕਿਨ ਉਹਨਾਂ ਕਿਸਾਨਾਂ ਦੀ ਯਾਦਗਾਰ ਬਣਾਣੀ ਹੈ ਇਸ ਤੁਹਾਡੇ ਕੁਝ ਏਰੀਆ ਦੇ ਵਿੱਚ 10 ਏਕੜ ਦੇ ਵਿੱਚ ਅਸੀਂ ਕਿਸਾਨੀ ਸੰਘਰਸ਼ ਦੀ ਯਾਦਗਾਰ ਬਣਾਉਣਾ ਹੈ ਪੰਜਾਬ ਸਰਕਾਰ ਵੱਲੋਂ ਲੋ ਤੁਹਾਡਾ ਸਾਰਿਆਂ ਦਾ ਇੱਕ ਆਸਵਾ ਆਸਾ ਬੁੱਢਰ ਲੇਜੀਟੇਟ ਕਿਸਾਨ ਮਰ ਗਏ ਉੱਥੇ ਜਿਹੜੀ ਸੜਕ ਹੈ ਉਹਨਾਂ ਦੇ ਨਾਮ ਤੇ ਲਿਖ ਰਏ ਕਿ ਅਸੀਂ ਉਹਨਾਂ ਨੂੰ 5-5 ਲੱਖ भी ਦੇ ਕੇ ਭੇਜਤਾ ਹੈ ਤੇ ਜਿੰਨੇ ਕਿਸਾਨ ਸਿੰਘਾਸ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਸਾਰੇ ਉਹਨਾਂ ਦੇ ਪਰਿਵਾਰ ਨੂੰ ਨੌਕਰੀ 5-5 ਲੱਖ ਰੁਪਈਆ ਤੇ ਜਿਹੜਾ ਖੇਤ ਮਜ਼ਦੂਰ ਵੀ ਕੋਈ ਸ਼ਹੀਦ ਹੋ ਉਹਦੇ 17000 ਰੁਪਇਆ ਪ੍ਰਤੀ ਏਕੜ 850 ਰੁਪਇਆ ਜਿਹੜਾ ਕਮਿਸ਼ਨ ਦੇ ਆਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਟਰ ਜੀ ਦਾ ਖਾਤਸਾ ਵੈਟਰ ਜੀ ਕੀ ਖਾਤਸਾ